ਕਿੰਨੇ ਕਿੱਤੇ ਗਾਵੇਂ ਆਤਰਨ ਇੱਥੇ ਆ ਬੰਦਾ ਉਹ ਪਤਾ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਪਤਾ ਫਿਰ ਨੂੰ ਪਤਾ ਓਏ ਗੱਡੀ ਦੇ ਗੱਡੀ ਆ ਗੱਡੀ ਮੈਂ ਗੱਡੀ ਨਾਲ ਭੇਜ ਇੱਕ ਗੱਡੀ ਭੇਜ ਇੱਕ ਗੱਡੀ ਪੁਰਸ ਵਾਲੇ ਭੇਜ ਗੱਡੀ ਲੈ ਤੂੰ ਜਾਨ ਵੱਜ ਗਈ ਚੱਲ ਫੇਰੇ ਤੂੰ ਗੱਡੀ ਚਲਾ ਓਏ ਇਹ ਗੱਡੀ ਕਿਵੇਂ ਚਲਾਉਂਗਾ ਓ ਨਹੀਂ ਚੱਲਨੀ ਆ ਗਈ ਸਰ ਪੁਲਿਸ ਵਾਲੀ ਗੱਡੀ ਕੱਢ ਆ ਗਈ ਸਰ ਆ ਲੈ ਵਾ ਵਾ ਪੁਲਿਸ ਵਾਲੀ ਗੱਡੀ ਕੁਛ ਨਹੀਂ ਹੋਣ ਦਿੰਦਾ ਤੈਨੂੰ ਪਤਾ ਨੂੰ ਦੇ ਅੱਛਾ ਛੱਡ ਕੋ ਤੇ ਤੂੰ ਨਾਲ ਜਾਏ ਦਾ ਨਾਲ ਵੀ ਤੂੰ ਮੈਂ ਕਿੱਥੇ ਪੁੱਤਰ ਤੇਰੀ ਗੱਡੀ ਤੇਰੀ ਨਾਲ ਵੀ ਇਹੀ ਚਾਹੁੰਦੇ ਚੱਲ ਰਹੀ ਹੈ ਤੇ ਤੂੰ ਆ ਕੇ ਕੋਈ ਨਹੀਂ ਕਰਾਉਂਗਾ ਉਹਨੂੰ ਕੁਛ ਨਹੀਂ ਹੋਣ ਦੇਣਾ ਚਲ ਚਲ ਚਲ ਮੈਂ ਬੈਠ ਤੂੰ ਕਾਕਾ ਇਹ ਨਾਲ ਜਾ ਰਹੇ ਤੁਸੀਂ ਦੋ ਬੰਦੇ ਇੱਕ ਬੰਦਾ ਨਾਲ ਅੱਗੇ ਬੈਠ ਬਈ ਮੁੰਡਾ ਕਿੱਥੇ ਆ ਜਾ ਮੁੰਡੇ ਚਲੋ ਲੈ ਜਾ ਨਾ ਨਾ ਰੱਖ ਉਹ ਰੱਖ ਲੈ ਜਾ ਲੈ ਜਾ ਤੂੰ ਓਏ ਕਿਉਂ ਤੇ ਉਹ 50000 ਰੁਪਏ ਫੜ ਉਹ ਛੱਡ ਜਾ ਇਹ ਨੂੰ ਸੈਟਲਮੈਂਟ ਹੋਣੀ ਆ ਜਾ ਤੂੰ ਨਹੀਂ ਆਇਆ ਤੂੰ ਆਇਆ ਤੇ ਮਰ ਜਾ ਪੂਰਾ ਕਰਕੇ ਮੈਨੂੰ ਫੋਨ ਕਰਦਾ ਫੋਨ ਨੰਬਰ ਆਪਣੇ ਘਰ ਮੈਂ ਰਹਿਗੇ ਨਹੀਂ ਫੋਨ ਫੋਨ ਲੈ ਲਓ ਸਾਰੇ ਡਾਕਟਰ ਜੇਪਾ ਰਿਹਾ ਆ ਬੰਦੇ ਨੂੰ ਚਲੋ ਚਲੋ ਖੜੇ ਬਰੇ ਖੜੇ ਇੱਕ ਡਾਕਟਰ ਸਾਲਾ ਲੱਗਿਆ ਡੋਕਟਰ ਸਾਹਿਬ ਅਸੇਦੂ ਸਾਹਿਬ ਨਾਲ ਗੱਲ ਕਰੋ ਅਗਲ ਕਰੋ ਸੇਦੂ ਸਾਹਿਬ ਨਾਲ ਕਰੋ ਡੋਕਟਰ ਸਾਹਿਬ ਡਾਕਟਰ ਸਾਹਿਬ ਕੀ ਹਾਲ ਹੈ ਬੰਦੇ ਦਾ ਨਾ ਤਾਂ ਜੀ ਇੱਕ ਹਿਊਮਰਸਾ ਸੱਟ ਲੱਗ ਰਿਹਾ ਹੈ ਬਾਕੀ ਐਕਸਰੇ ਕਰਾਣੇ ਆ ਹੈਡ ਇੰਜਰੀ ਵੀ ਕਰਤਾ ਨਹੀਂ ਹੈ ਜੀ ਨਹੀਂ ਹੈਡ ਇੰਜਰੀ ਤਾਂ ਉਹ ਬੋਲਦਾ ਠੀਕ ਸੀਗਾ ਜੋ ਲੱਗੂਗਾ ਮੈਂ ਆਪੇ ਕਰ ਦੂੰਗਾ ਮੁੰਡੇ ਉੱਥੇ ਨਾਲ ਹੈਗੇ ਤੇ ਹੋਰ ਹੋਰ ਇਹ ਟੁੱਟੀ ਹੈ ਕਿ ਕੁਝ ਹੋਰ ਵੀ ਹੈ ਪਤਾ ਠੀਕ ਹੈ ਯਮਰ ਯਮਰ ਜੈ ਲੱਗਦਾ ਹੈ ਹਾਂ ਤੇ ਤੁਰਦਾ ਤਾਂ ਠੀਕ ਹੈ ਚਲੋ ਬਹੁਤ ਵਧੀਆ ਤੇ ਉਹ ਉਹਦੀ ਬਲੀਡਿੰਗ ਬਲੂਡਿੰਗ ਰਹਿਣਾ ਹੋਵੇ ਤਾਂ ਆਪਰੇਸ਼ਨ ਆਪਰੇਸ਼ਨ ਵੀ ਹੈ ਇਸ ਤਰੀਕੇ ਨਾਲ ਤੇ ਜੇ ਵੈਸੀ ਲਾਈਨ ਫ੍ਰੈਕਚਰ ਹੈ ਤਾਂ ਫਿਰ ਤੇ ਬਲੀਡਿੰਗ ਹੁੰਦੀ ਇਹ ਵਾਰ ਸਰ ਜੇ ਬੂੰ ਜੇ ਤਾਂ ਜੋੜਨਾ ਪੈਦਾ ਵਿੱਚੋਂ ਪਾਉਣਾ ਪੈਦਾ ਹੋ ਜਾਏਗਾ ਜੀ ਉਹ ਤੇਰੇ ਕੋਲ ਟ੍ਰੇਡ ਲਾਉਂਦਾ ਅੰਮ੍ਰਿਤ ਹਾਂ ਯਾਰ ਚਲੋ ਮੈਨੂੰ ਫੇਰ ਦੱਸ ਦੇਣਾ ਮੈਂ 2 ਘੰਟਿਆਂ ਨੂੰ ਫੇਰ ਫੋਨ ਕਰਕੇ ਪੁੱਛੂੰ ਚੰਗਾ